ਗਾਦਿਆਂ ਜੀ ਪਾਰਾਂ ਬੋਤਲਾਂ ਨਾਲੇ ਨਾਗਣੀ ਦੇ ਡੱਬੀ ਵੀ ਪਰਾਦੇਓ ਨਾਮਾਂ ਬਹੁਤਾ ਪੂਜ ਮੰਗਾ ਗੱਲ ਕਹਿਣ ਲੱਗਾ ਸੰਗਾ ਹਰ ਵੀਕੈਂਡ ਕੰਮੇ ਕਰਾਦੇਓ ਵੀਕੈਂਡ ਕੰਮੇ ਕਰਾਦੇਓ